सतनाम श्री वाहे गुरु साहिब जी टोडि महल्ला ਪੰਜਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਕਿੰਤਾ ਲਾਹੇ ਹਮਾਰੀ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੋ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਜੈ ਦੂਜੀ ਠਾਹਰ लेखा छोड़ अलेख है छूट है हम निर्गुण लेहू बारी साद बखसिंद सदा मिहर मेहरबान ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਉ ਆਖ ਲਿਹੁ ਇਹ ਬਾਰੀ ਸਦ ਬਖ ਸਿੰਦ ਸਦਾ ਮਿਹਰਵਾਨ ਸਵਨਾੰਦੀ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਉ राख ले हो एह बारी वाहे गुरु जी का खालसा वाहे गुरु जी की फतह टोडी महल्ला पांचवान सतगुरु मिलै सुख नाम हर शोभा चिंता लाहे हमारी